ਕਦਾਂ ਟੁੱਟੇ ਨਹੀਂ ਸੀ ਤੜਾਏ ਗਏ ਆ ਟੁੱਟੇ ਨਹੀਂ ਸੀ ਤੜਾਏ ਗਏ ਆ ਰੋਏ ਨਹੀਂ ਸੀ ਵੀਰੇ ਸਰਵਾਏ ਗਏ ਆ ਚੰਗੇ ਨਹੀਂ ਸੀ ਚੱਲ ਮੰਨ ਲਿਆ ਪਰ ਐਨੇ ਮਾੜੇ ਵੀ ਨਹੀਂ ਸੀ ਜਿੰਨੇ ਬਣਾਏ ਗਏ